ਮੰਤਰ ਜਪਦੇ ਜਾਂ ਮੰਤਰ ਪੜ੍ਹਦੇ ਹੋਏ ਨਜ਼ਰ ਆਦਿ ਕਿਵੇਂ ਉਹ ਲੋਕਾਂ ਨੂੰ ਇਹ ਬਹਾਨਾ ਬਣ ਗਿਆ ਉਹਨਾਂ ਦੇ ਪਰਤਾਜ ਤੇ ਸੋਚ ਦੇਖੋ ਜੀ ਅ ਅੱਗੇ ਪਿੱਛੇ ਵਾਲੇ ਲੋਕ ਤਾਂ ਬਹਾਨਾ ਮਤਲਬ ਸ਼ਰਮ ਆਂਦੀ ਹੈ ਮੈਨੂੰ ਤੁਸੀਂ ਰਾਜਨੀਤੀ 'ਚ ਹੋ ਰਾਜਨੀਤੀ ਦੀ ਗੱਲ ਕਰੋ ਦੀ ਗੱਲ ਕਰੋ ਆ ਨਾ ਨਾ ਨਾ ਹੋਣ ਦੀ ਗੱਲ ਕਰੋ ਤੁਸੀਂ ਇਸ ਚੀਜ਼ ਦੀ ਗੱਲ ਕਰੋ ਕਿ ਚਲੋ ਮ ਜੀ ਨੂੰ ਮੈਂ ਇਹ ਪੁੱਛਣਾ ਚਾਹੂੰਗੀ ਜੀ ਤੁਹਾਡੇ ਹਰ ਇੱਕ ਦੀ ਦੁਕਾਨ ਤੇ 20 ਰੁਪਏ 'ਚ ਚਿੱਟਾ ਕਿਉਂ ਮਿਲਦਾ ਹੈ ਕਿਉਂ ਮਿਲਦਾ ਹੋਇਆ ਚਿੱਟਾ 来来 אבי来यो 3.4 साल 5 साल तन्नो 111 दिन भी मिले बाद देखो जी चलदी तो अना दी सी ना ਚਲਦੀ ਤਾਂ ਮਜੀਠੀ ਅੰਕਲ ਦੀ ਸੀ 111 ਤੁਹਾਡੀ ਮਾਰੀ ਅਗਰ ਸਰਕਾਰ ਬਣੂਗੀ ਸਤੂ ਸਾਹਿਬ ਕੋਲੇ ਐਡਮਿਨਿਸਟ੍ਰੇਟਿਵ ਪਾਵਰ ਨਹੀਂ ਹੋਊਗੀ ਜਿਹਦਾ ਉਹ ਪਹਿਲਾਂ ਵੀ ਅਕਸਰ ਜ਼ਿਕਰ ਫਿਲਹਾਲ ਤੁਸੀਂ ਬਸ ਆਹ ਦੇਖੋ ਸਾਈਡ ਤੇ ਸ਼ਰਾਬੀ ਇੱਕ ਤੇ ਡਰੱਗ ਮਾਫੀਆ ਇੱਕ ਸਾਈਡ ਤੇ ਇਮਾਨਦਾਰ ਬੰਦਾ ਇੱਥੇ ਮੈਂ ਖਤਮ ਕਰਨਾ ਚਾਹੂੰਗੀ ਤੇ ਇਹ ਤੁਹਾਡੇ ਦੇ ਅੰਦਰ ਤੁਹਾਨੂੰ ਵੀ ਦੇ ਲੋਕਾਂ ਕਰੀ ਬਤਾਂਦਾ ਉਹਨਾਂ ਨੂੰ ਦੇਖੋ ਜੀ ਆ ਪੁਰਾਣਾ ਵਾਲਾ ਠੀਕ ਨੇ ਦਿੱਲੀ ਦੇ ਲੋਕਾਂ ਲਈ ਬਣਾਇਆ ਸੀ ਪੰਜਾਬ ਮਾਡਲ ਉਹਨਾਂ ਨੇ ਪੰਜਾਬ ਦੇ ਲੋਕਾਂ ਨਹੀਂ ਬਣਾਏ ਦੇ ਵੈਰੀ ਡਿਫਰੈਂਟ ਪੀਪਲ ਹੈਨਾ ਤਾਂ ਇਹ ਸਮਝਣ ਲਈ ਯੂ ਨੀਡ ਟੂ ਅੰਡਰਸਟੈਂਡ ਕਿ ਡਿਫਰੈਂਸਿਸ ਕੀ ਹੈ ਉਹਨਾਂ ਚ ਠੀਕ ਹੈ ਨਾ ਨਾ ਨਾ ਨਾ ਨਾ ਨਾ ਮੇਰੇ ਮਿੰਟੂ ਦੇਖੋ ਜੀ ਇਮਾਨਦਾਰ ਬੰਦੇ ਦੇ ਪੈਸੇ ਕੱਟ ਹੀ ਹੋਣਗੇ ਹੋਰ ਉੱਤੇ ਜਾਣਗੇ ਬਲੈਕ ਮੈਨਿਕ ਮਈ ਸੀ ਦੋ ਦਿਨ ਤੋਂ ਸਿੱਧੂ ਸਾਹਿਬ ਪੂਰਾ ਪੂਰਾ ਪੰਜਾਬ ਕੀ ਕਹਿ ਰਹੇ ਵੈਸ਼ਨ ਦੇ ਵੀ ਗਏ ਨੇ ਇੱਕ ਚੰਡੀਗੜ੍ਹ ਚਲੋ ਬੋਲਦੇ ਨੇ ਸਿੱਧੂ ਸਾਹਿਬ ਚਾਹੇ ਪੱਤਰਚਾਰ ਦੇ ਦੇਖੋ ਜੀ ਮੈਂ ਤੁਹਾਨੂੰ ਹੱਥ ਜੋੜ ਕੇ ਇੱਕ ਚੀਜ਼ ਬੋਲ ਦੇਖੋ ਜੀ ਉਹ ਪੁਰਾਣਾ ਵਾਲਾ ਠੀਕ ਹੈ ਨਾ ਅ ਦਿੱਲੀ ਮਾਡਲ ਉਹਨਾਂ ਨੇ ਦਿੱਲੀ ਦੇ ਲੋਕਾਂ ਲਈ ਬਣਾਇਆ ਸੀ ਪੰਜਾਬ ਮਾਡਲ ਉਹਨਾਂ ਨੇ ਪੰਜਾਬ ਦੇ ਲੋਕਾਂ ਲਈ ਬਣਾਇਆ ਦੇ वेरी ਡਿਫਰੈਂਟ ਪੀਪਲ ਹੈ ਨਾ ਤਾਂ ਇਹ ਸਮਝਣ ਲਈ ਯੂ ਨੀਡ ਟੂ ਅੰਡਰਸਟੈਂਡ ਕੀ ਡਿਫਰੈਂਸਸ ਕੀ ਹੈ ਉਹਨਾਂ ਨਾ ਨਾ ਨਾ ਨਾ ਨਾ ਨਾ ਮੇਰੇ ਸਿੱਧੂ ਸਾਹਿਬ ਨੇ ਰਬੇ ਜੀ ਕੋਲ ਪੈਸੇ ਤੇ ਇਮਾਨਦਾਰ ਬੰਦੇ ਦੇ ਪੈਸੇ ਕੱਟੀ ਹੋਣਗੇ ਹੋਰ ਉੱਤੇ ਜਾਣਗੇ ਬਲੈਕ ਪੰਜਾਬ ਕੀ ਕਹਿ ਰਹੇ ਦਿਨ ਗਏ ਸੀ ਰਾਤੀ ਸਵੇਰੇ ਪਹੁੰਚ ਗਏ ਉਹ ਮੀਟਿੰਗ ਸੀ ਚੰਡੀਗੜ੍ਹ ਚਲੋ ਉਹ ਤੋਂ ਬਾਅਦ ਜਿਵੇਂ ਤੂੰ ਤੂੰ ਬੋਲਦੇ ਨੇ ਸਿੱਧੂ ਸਾਹਿਬ ਚਾਹੇ ਪੱਤਰਕਾਰ ਹੋਣ ਚਾਹੇ ਆਮ ਜਨਤਾ ਦੇ ਦੇਖੋ ਜੀ ਮੈਂ ਤੁਹਾਨੂੰ ਹੱਥ ਜੋੜ ਕੇ ਇੱਕ ਚੀਜ਼ ਪੁੱਛਦੀ ਆ ਹੈਨਾ ਜੀ ਯਾ ਤਾਂ ਇਮਾਨਦਾਰ ਉਹ ਤੁਸੀਂ 21 ਬੰਦੇ ਹੋਗੇ ਆਊਟ ਆਫ ਐਵਰੀਬਾਡੀ ਜੋ ਕਹਿ ਰਹੇ ਹੋਗੇ ਨਹੀਂ ਜੀ ਅਸੀਂ ਇਹ ਤਾਂ ਇਹ ਤਾਂ ਸਾਰੇ মিডিਆ ਦੇ ਹੀ ਬੰਦੇ ਨੇ ਸਵਾਲ ਪੁੱਛਣਾ ਹੁੰਦਾ ਬਾਕੀ ਦਾਦੇ ਸੁਣਦੇ ਨੇ ਕਿ ਤੁਹਾਨੂੰ ਉਹ ਤੁਹਾਡਾ ਜਵਾਬ ਸੁਣਾਗੇ ਅਸੀਂ ਜੀ ਫਸਲਾ ਦੇਖੋ ਜੀ ਫਿਲਹਾਲ ਉਹ ਤਾਂ ਹੋएगी 4 ਸੀਟ ਇਹ ਇੱਕ ਗੱਲ ਦੱਸ ਨਾ ਇਹਨਾਂ ਤੇ ਕੋਈ ਪੈਸੇ ਦਾ ਕੇਸ ਠੀਕ ਹੈ ਨਾ ਇਹਨਾਂ ਦੀ ਈਡੀ ਰੇਡ ਹੈ ਨਾ ਕੀ ਕਰ ਲੈਣਗੇ ਡਰਦੇ ਆ ਲੋਕ ਇਹ ਜੇ ਇਮਾਨਦਾਰ ਬੰਦੇ ਕੋਲ ਠੀਕ ਹੈ ਸਸ਼ੀ ਗਾਲ ਭਗਵਾ